ਮੈਂ ਕਿਹਾ ਇਹ ਨਹੀਂ ਸੀ ਜੇ ਹੱਸਾ ਨਹੀਂ ਸਕੇ ਦਾਰੁ ਲਾ ਦੋ ਮੈਂ ਕਿਹਾ ਸੀ ਜੇ ਮਿਲਾ ਨਹੀਂ ਸਕੇ ਤਾਂ ਪੁਲਾ ਦੋ ਰੱਬਾ ਮੈਂ ਹੋਰ ਵਕਤ ਬਰਬਾਦ ਨਹੀਂ ਕਰਨਾ ਮੈਂ ਵੀ ਇੱਕ ਇਨਸਾਨ ਆ ਜੋ ਮੈਨੂੰ ਭੁੱਲ ਗਿਆ ਮੈਂ ਉਹਨੂੰ